ਕੁਝ ਵਿਗਿਆਨੀਆਂ ਇੱਕ ਪ੍ਰਯੋਗ ਕੀਤਾ। ਉਹਨਾਂ ਨੇ ਦੋ ਬਾਂਦਰ ਪਿੰਜਰੇ 'ਚ ਤਾੜਤੇ ਤੇ ਪਿੰਜਰੇ ਦੇ ਉੱਤੇ ਨਾ ਕੇਲਾ ਬੰਨਤਾ। ਹੁਣ ਬਾਂਦਰ ਜਦੋਂ ਕੇਲੇ ਵੱਲ ਜਾਇਆ ਕਰਨ ਤੇ ਬਾਂਦਰਾਂ ਨੂੰ ਕੱਢ ਕੇ ਚੰਗੀ ਤਰ੍ਹਾਂ ਕੁੱਟਿਆ ਕਰਨ ਉਹ। ਫੇਰ ਬਾਂਦਰ ਕੇਲੇ ਵੱਲ ਨੂੰ ਜਾਣ, ਫੇਰ ਚੰਗੀ ਤਰ੍ਹਾਂ ਉਹਨਾਂ ਨੂੰ ਕੁੱਟਣ। ਇਹ ਸੈンスਲਾ 5-7 ਦਿਨ ਚੱਲਿਆ। 5-7 ਦਿਨ ਬਾਅਦ ਬਾਂਦਰਾਂ ਨੂੰ ਐ ਲੱਗਣ ਲੱਗਿਆ ਵੀ ਕੇਲੇ ਵੱਲ ਨੂੰ ਜਾਣਾ ਗਣਾ। ਹਾਲਾਕੇ ਕੇਲਾ ਦਾ ਬਾਂਦਰ ਖਾਊ ਗਈ ਉਹ ਤੋਂ ਬਾਅਦ ਉਹਨਾਂ ਨੇ ਇੱਕ ਨਵਾਂ ਬਾਂਦਰ ਉਸ ਪਿੰਜਰੇ ਚ ਵਾੜਤਾ ਜਦੋਂ ਨਵਾਂ ਬਾਂਦਰ ਵਾੜਤਾ ਹੁਣ ਉਹਨੂੰ ਪਤਾ ਨਹੀਂ ਸੀ ਵੀ ਇੱਥੇ ਕੀ ਸਿਲਸਿਲਾ ਚੱਲਦਾ ਫੜੋ ਕੇਲੇਵਾਲ ਨੂੰ ਜਾਨ ਲੱਗਿਆ ਜਦੋਂ ਕੇਲੇਵਾਲ ਨੂੰ ਜਾਨ ਲੱਗਿਆ ਹੁਣ ਬਾਹਰ ਜਿਹੜੇ ਬੰਦਿਆਂ ਨੇ ਜਿਹੜਾ ਕੌਮੀਅਤ ਦੀ ਸਾਡੀ ਗੱਲ ਕਰਦਾ ਸੀ ਆਪ ਹੀ ਉਹਨੂੰ ਢਾ ਲੈਨੇ ਆ ਸਹੀ ਹੈ ਕੌਮੀਅਤ ਵੱਲ ਜਾਣਾ ਗਨਾਹ ਥੋੜੀ ਆ ਆਪਦੀ ਕੌਮੀਅਤ ਦੀ ਗੱਲ ਕਰਨੀ ਗਨਾਹ ਥੋੜੀ ਆ ਪਰ ਅਸੀਂ ਆਪ ਹੀ ਢਾ ਲੈਨੇ ਆ ਵੀ ਨਹੀਂ ਯਾਰ ਤੂੰ ਸਾਡੇ ਛੇਤਰ ਅੱਜ ਤੱਕ ਜਿਹੜੀ ਵੀ ਪਾਰਟੀ ਇੱਥੇ ਸਰਕਾਰ ਬਣਾਉਂਦੀ सेंटर ਸੈਂਟਰ 'ਚ ਸਰਕਾਰ ਬਣਾਉਂਦੀ ਆ ਇਹ ਜ਼ਰੂਰ ਕਹਿ ਦੇਣਗੇ ਵੀ ਨਹੀਂ ਸਿੱਖਾਂ ਨਾਲ ਧੱਕਾ ਹੋ ਗਿਆ ਕੋਈ ਮਾੜਾ ਮੋਟਾ ਸਿੱਖਾਂ ਨਾਲ ਵੀ ਨਹੀਂ ਕਹਿਣਗੇ ਪੰਜਾਬ 'ਚ ਧੱਕਾ ਹੋਇਆ ਸਪੈਸੀਫਿਕ ਕਦੇ ਵੀ ਹੋਣਗੇ ਵੀ ਰਹਿੰਦੇ ਕੌਣ ਆ ਕੀ ਵੀ ਨਸਲ ਖੁਸੀ ਹੋਈ ਆ ਬਸ ਯਾ ਇਹ ਕਹਿ ਦੇਣਗੇ ਵੀ ਹਾਂ ਸਿੱਖਾਂ ਨਾਲ ਧੱਕਾ ਹੋਇਆ ਧੱਕਾ गन ਹਥਿਆਰ ਰੱਖਣ ਦਾ ਸਭ ਤੋਂ ਜ਼ਿਆਦਾ ਜਿਹੜਾ ਉਹ ਇੱਕ ਰਵਾਜ਼ ਪੰਜਾਬ ਚ ਹੈ ਪਰ ਇਹ ਪੁਆਇੰਟ ਮਿਸ ਕਰਨਗੇ ਇਹ ਨਹੀਂ ਦੱਸਦੇ ਵੀ ਮਿਨੀਮਮ ਕ੍ਰਾਈਮ ਰੇਟ ਆ ਪੰਜਾਬ ਚ ਗਨ ਕਾ ਗਨ ਦਾ ਕ੍ਰਾਈਮ ਆ ਸਾਰੇ ਦੇਸ਼ ਨਾਲ ਸਾਨੂੰ ਬਦਨਾਮ ਕਰਨਗੇ ਸਾਡੇ ਤੇ ਬਦਨਾਮ ਕਰਨ ਖਾਤਰ ਨਾਲ ਇੱਕ ਮੇਲ ਡੋਮੀਨੇਟਡ ਪੁਰਸ਼ ਪ੍ਰਧਾਨ ਸੁਸਾਇਟੀ ਆ ਇਹ ਇਹ ਸਾਰਾ ਕੁਝ ਜੋ ਰਚਿਆ ਜਾਂਦਾ ਨਾ ਇਹ ਕੌਮਾਂ ਤੇ ਜੈਨੋਸਾਈਡ ਜਾਂ ਉਹਨਾਂ ਤੇ ਜ਼ੁਲਮ ਕਰਨ ਲਈ ਰਚਿਆ ਜਾਂਦਾ ਕਿਹੜੀ ਮੇਲ ਪ੍ਰਧਾਨ ਸੁਸਾਇਟੀ ਆ ਸਭ ਤੋਂ ਵੱਧ ਜਿਹੜਾ ਵਿਮਨ ਤੇ ਅਤਿਆਚਾਰ ਹੁੰਦੇ ਆ ਜ਼ੁਲਮ ਹੁੰਦੇ ਨਾਲਕਸਾਨੀ ਝੰਡਾ ਚੁਲਾਇਆ ਗਿਆ ਸੀ ਉਦੋਂ ਵੀ ਚੀਕਾਂ ਨਿਕਲ ਗਈਆਂ ਸੀ ਨਾ ਗੁਲਾਮਾਂ ਦੀਆਂ ਵੀ ਯਾਰ ਬੜੀ ਗਲਤ ਗੱਲ ਹੋ ਗਈ ਆ ਦੇਖੋ ਆ ਤਾਂ ਬਹੁਤ ਗਲਤ ਗੱਲ ਉਹ ਬੰਦਰਾ ਅਲੀ ਮਾਨਸਿਕਤਾ ਜਦੋਂ ਤੱਕ ਅਸੀਂ ਇਹ ਨਹੀਂ ਸਮਝਦੇ ਇਸ ਗੁਲਾਮ ਸੋਚ ਤੋਂ ਆਪਦੇ ਆਪ ਨੂੰ ਆਜ਼ਾਦ ਨਹੀਂ ਕਰਦੇ ਉਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗਣਾ ਸਾਡਾ ਆਗੂ ਕੌਣ ਆ ਸਾਡਾ ਜਰਨੈਲ ਕੌਣ ਫਿਰ ਜਿਹੜਾ ਸਾਡੀ ਕਿੱਥੇ ਤੇਰੇ ਅਗੀ साड़ी जमीर ਕਿੱਥੇ रहेगी ਗਈ ਕਿੱਥੇ ਨਸਲਾਂ ਨੂੰ ਬਚਾਵਾਂਗੇ ਕਿੱਥੇ ਆਪਦੇ ਆਕੀਦਿਆਂ ਨੂੰ ਸਾਡੇ ਗ੍ਰੰਥਾਂ ਨੂੰ ਬਚਾਵਾਂਗੇ ਸੋ ਇਸ ਗੁਲਾਮ ਮਾਨਸਿਕਤਾ ਇਹ ਇਹ ਮਾਨਸਿਕ ਨਸ਼ਲਕੁਸ਼ੀ ਆ ਜਿਹੜੀ ਲਗਾਤਾਰ ਕੀਤੀ ਜਾ ਰਹੀ ਆ ਸਾਰੀਆਂ ਪਾਰਟੀਆਂ थोड़े बच्चे ਐਜੂਕੇਸ਼ਨ ਨੂੰ ਮੂਰੇ ਰੱਖਦੀਆਂ ਅਸੀਂ ਤੁਹਾਡੇ ਬੱਚਿਆਂ ਨੂੰ ਤੁਸੀਂ एजुकेशन ਚ ਪੜ੍ਹਾਤੀ ਰਹੇ ਹੋ हो ਉਹ ਆ ਕੰਟੈਂਟ ਜ਼ਰੂਰੀ ਆ ਨਾ ਕੰਟੈਂਟ ਤੁਹਾਡਾ ਪੰਜਾਬ ਪੱਖੀ ਹੈ ਕਿ ਨਹੀਂ that is important ਵੀ ਨਹੀਂ ਵੀ ਤੁਸੀਂ ਐਜੂਕੇਟ ਕਰਨਾ ਐਜੂਕੇਟ ਕਰਦੇ ਹੋ ਤੁਸੀਂ ਦਿੱਲੀ ਦੇ ਜਿਹੜੇ ਨੈਰੇਟਿਵ ਨਾਲ पंजाब ਨੂੰ ਤੁਸੀਂ ਅੱਜ ਪੰਜਾਬ ਚ ਜਿਸ ਲੈਵਲ ਤੇ ਹਿੰਦੀ ਸਥਾਪਿਤ ਹੋਗੀ ਤੇ ਅਸੀਂ ਆਪ ਵੀ ਪੰਜਾਬੀ ਲਈ ਉਹਦੇ ਲਈ ਸੰਘਰਸ਼ ਕਰਦੇ ਤਾਂ ਹਿੰਦੀ ਸਥਾਪਿਤ ਹੋ ਗਈ ਇੱਥੇ ਆ ਕੇ ਸਵਰ ਇਹਦਾ ਕੀ ਮਤਲਬ ਆ ਇਹਦਾ ਮਤਲਬ ਪੰਜਾਬ ਚ ਅਸੀਂ ਦਿੱਲੀ ਇੰਡੀਅਨ ਸਟੇਟ ਦੇ ਗੁਲਾਮ ਆ ਸਾਨੂੰ ਗੁਲਾਮੀ ਦੀਆਂ ਨਿਸ਼ਾਨੀਆਂ ਇਹੀ ਹੁੰਦੀਆਂ ਕਿ ਸੰਗਰਲ ਨਹੀਂ ਗਲਾਂ ਚ ਪਾਏ ਜਾਂਦੇ ਜਿੱਦੇ ਪੁਲਿਸ ਚਾ ਖੜੇ ਆ ਨਾਲ ਆਪਣੇ ਇਹ ਵੀ ਸਾਡੇ ਸਾਡੇ ਚੋਂ ਹੀ ਆ ਜਦੋਂ ਕਹਨ ਕੋਈ ਪਛਾਣ ਤੇ ਹਮਲਾ ਹੋਊਗਾ ਨਾ ਪਛਾਣ ਦਸਤਾਰ ਜੋ ਸਜਾਈ ਹੈ ਇਹਨਾਂ ਨੇ ਇਹਦੇ ਤੇ ਵੀ ਹੋਊਗਾ ਬਖਸ਼ਰ ਕੋਈ ਨਹੀਂ ਜਾਂਦਾ ਫਿਰ ਸੋ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਜਦੋਂ ਅਸੀਂ 5 ਮਿੰਟ ਉਹਨਾਂ ਦੀ ਚੰਗੀ ਤਸੱਲੀ ਕਰਾਈ। ਚਾਰ ਸਾਡੇ ਜਿਹੜੇ ਕਹਿਣੋ ਵੀ ਸੀਨੀਅਰ ਆਗੂ ਸੀ ਉੱਥੇ ਬਾਪੂ ਜੀ ਸੀ, ਚਾਹਲ ਸਾਹਿਬ ਸੀ ਤੇ ਹੋਰ ਦੋ ਸਖਸ਼ੀਤਾ ਸੀ। ਚਾਰਾਂ ਦਾ ਪਾਰਾ ਜਿਵੇਂ ਜਰਨੈਲ ਹੁੰਦੇ ਆ ਨਾ ਐ ਸੀ। ਵੀ ਇਹਨਾਂ ਨੂੰ ਅੱਜ ਦਿਖਾਵਾਂਗੇ ਅਸੀਂ। ਬਾਪੂ ਜੀ ਕਹਿੰਦੇ ਤੁਸੀਂ ਸਾਨੂੰ ਸਾਨੂੰ ਗੁਲਾਮੀ ਦਾ ਅਹਿਸਾਸ ਹੋਰ ਗੁੜਾ ਕਰਾ ਰਹੇ ਹੋ। ਇੱਕ ਪਾਸੇ ਤਾਂ ਲੋ ਇਹ ਕਹਿ ਰਿਹਾ ਰਾਈਟ ਟੂ ਲਾਈਫ ਸ਼ੁੱਡ ਬੀ ਪ੍ਰੋਟੈਕਟਿਡ। ਜਦੋਂ लाइफ ਆ ਕਿਸੇ ਦੀ ਵੀ ਉਹ ਪ੍ਰੋਟੈਕਟ ਕਰਨੀ ਚਾਹੀਦੀ ਆ ਤੇ ਇੱਕ ਪਾਸੇ 25-25 ਸਾਲਾਂ ਤੋਂ ਬਾਅਦ ਸਾਡੇ ਬੰਦੀ ਸਿੰਘ ਜੇਲਾ ਕੱਟ ਜੇਲਾ ਕੱਟੀ ਬੈਠੇ ਆ ਤੁਸੀਂ ਉਹਨਾਂ ਨੂੰ ਰਿਹਾਨ ਨਹੀਂ ਕਰ ਰਹੇ ਫਿਰ ਕਿਹੜਾ ਲਾਅ ਤੁਸੀਂ ਸਾਨੂੰ ਦਿਖਾ ਰਹੇ ਕਿਹੜੇ ਲਾਅ ਦੀ ਜੱਜਮੈਂਟ ਸਾਡੇ ਤੇ ਪਾਉਣੇ ਜਦੋਂ ਸਾਡੇ ਤੇ ਪਾਣੀ ਹੋਵੇ ਉਦੋਂ ਲਾਅ ਦੀ ਜੱਜਮੈਂਟ ਉਦੋਂ ਕੋਈ ਲਾਉ ਦੀ ਜਜਮੈਂਟ ਸੁਸਾਇਟੀ ਤੇ ਐਗਜ਼ਿਸਟ ਨਹੀਂ ਕਰਦੀ ਉਦੋਂ ਕੋਈ ਮੋਰਲ ਜਜਮੈਂਟ ਐਗਜ਼ਿਸਟ ਨਹੀਂ ਕਰਦੀ ਤੇ ਜਿਹੜੀ ਗਵਰਨਮੈਂਟ ਨਸ਼ਾਖੁਸ਼ੀ ਕਰਾਉਂਦੀ ਆ ਮੈਜੋਰਟੀ ਤੁਹਾਨੂੰ ਤੁਹਾਡੇ ਆਗੂ ਦਾ ਪਤਾ ਹੋਣਾ ਚਾਹੀਦਾ ਤੁਹਾਨੂੰ ਤੁਹਾਡੇ ਇੱਥੋਂ ਜਿਹੜੇ ਰਹਿੰਦੇ ਆ ਉਹ ਵੀ ਦਿੱਲੀ ਦਿੱਲੀ ਜਾ ਕੇ ਕਾਰਾਂ ਇੱਥੋਂ ਭਜਾਉਂਦੇ ਆ ਜਦੋਂ ਕੋਈ ਫੈਸਲਾ ਲੈਣਾ ਹੋਵੇ ਤੀਜੇ ਕਿ ਦਿਨ ਮੁੱਖ ਮੰਤਰੀ ਬਦਲ ਦਿੰਦੇ ਆ ਉਹ ਉਹਦਾ ਆਏ ਨਚਾਉਂਦੇ ਆ ਯਾਰ ਐਡੀ ਸਾਡੀ ਔਕਾਤ ਸਾਡੀ ਇਹੀ ਰਹਿ ਗਈ ਫਿਰ ਕਾਹਦਾ ਬਾਦਸ਼ਾਹੀ ਦਾਵਾ ਕਿਉਂ ਅਸੀਂ ਜਾ ਕੇ ਨਾਤਮਸਤਕ ਹੁੰਨੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਪੰਜਾਬ ਦੀ ਆਪਦੀ ਕੋਈ ਕੌਮियत ਹੀ ਨਹੀਂ ਆ ਸਾਡੀਆਂ ਜ਼ਮੀਰਾਂ ਹੀ ਨਹੀਂ ਆ ਅਸੀਂ ਫਸਲਾਂ ਦੀ लड़ाई ਲੜ ਤੱਕ ਹੀ ਰਹਿ ਗਏ ਕਿ ਨਸਲਾਂ ਦੀ ਲੜਾਈ ਸਾਨੂੰ ਲੜਨੀ ਨਹੀਂ ਆਉਂਦੀ ਅਸੀਂ ਜ਼ਮੀਨਾਂ ਬਚਾਉਣ ਤੱਕ ਰਹਿ ਗਏ ਹੋਂ ਦੀ ਲੜਾਈ ਨਹੀਂ ਲੜਨੀ ਆਉਂਦੀ ਸਾਨੂੰ ਅੱਜ ਤੱਕ ਸਾਡੇ ਗਲਾਂ ਤੱਕ ਆਈ ਪਈ ਆ ਗੱਲ ਫਿਰ ਕਦੋਂ ਜਾਗੋਗੇ ਉਦੋਂ ਜਾਗਾਂਗੇ ਜਦੋਂ ਸਭ ਕੁਝ ਸਾਡੇ ਤੋਂ ਖੁੱਸ ਗਿਆ ਫਿਰ ਤਾਂ ਇੱਥੇ ਜੇ ਕਿਸੇ ਧੀ ਭੈਣ ਦੀ ਰੱਬ ਨਾ ਕਰੇ ਬੇਪਤੀ ਹੋ ਰਹੀ ਹੋਵੇ ਤੇ ਇੱਥੇ ਬੈਠ ਕੇ ਇਹ ਤਾਂ ਸ਼੍ਰੀ ਸਾਹਿਬ ਲੈ ਕੇ ਨਿਕਲਣਾ ਪਊਗਾ ਤੇ ਇੱਕ ਪਾਸੇ ਧੀ ਭੈਣ ਦੀ ਬੇਪੱਤੀਆਂ ਦਾ ਨਿਆਂ ਲੈਣਾ ਪਿਆ ਇੱਕ ਪਾਸੇ ਕੁਝ ਐਮਐਲਏ ਆ ਜਿਹੜੇ ਝਾੜੂ ਵਾਰੇ ਤੇ ਹੋਰ ਇਹਨਾਂ ਨੂੰ ਇਹਨਾਂ ਦੀਆਂ ਸਰਕਾਰਾਂ ਬਣਾਉਣ ਵਾਲਾ ਕੰਮ ਪਿਆ ਜਿਨ੍ਹਾਂ ਨੇ ਇਹੀ ਕੰਮ ਕਰਨਾ ਸਾਡੇ ਨਾਲ ਫਿਰ ਤੁਸੀਂ ਕੀ ਕਰੋਗੇ ਕਿੱਥੇ ਗਈਆਂ ਸਾਡੀਆਂ ਜ਼ਮੀਰਾਂ ਇਹ ਜ਼ਮੀਨਾਂ ਵੀ ਨਹੀਂ ਬਚਦੀਆਂ ਇਹ ਵੀ ਭੁੱਲ ਜਿਓ ਤੁਸੀਂ ਵੀ ਪੰਥ ਤੋਂ ਬਿਨਾਂ ਜ਼ਮੀਨਾਂ ਬਚ ਜਾਣਗੀਆਂ ਇੱਕ ਗੱਲ ਮੀਡੀਆ ਨੂੰ ਖਾਸ ਕਰਕੇ ਆਪਾਂ ਕਹਿਣੀ ਆ ਜਿਹੜਾ ਮੀਡੀਆ ਅੱਜ ਪੈਸੇ ਲੈ ਲੈ ਕੇ ਕਦੇ ਬਾਦਲਕਿਆਂ ਪਿੱਛੇ ਕਦੇ ਝੜੂ ਵਾਲਿਆਂ ਪਿੱਛੇ ਕਦੇ ਕਾਂਗਰਸ ਪਿੱਛੇ ਕਦੇ ਬੀਜੇਪੀ ਕੇ ਪਿੱਛੇ ਫਿਰਦਾ ਨਾ ਇੱਥੇ ਕੋਈ ਮੀਡੀਆ ਹਜੇ ਤੱਕ ਕੋਈ ਮੀਡੀਆ ਨਹੀਂ ਆਇਆ ਪੱਥ ਦਾ ਮਹਿਣਾ ਨਾ ਲੈ ਲਿਓ ਕਿਤੇ ਇਹਨਾਂ ਨੂੰ ਪਚਾ ਦਿਓ ਇਹ ਗੱਲਾਂ ਕੋਈ ਪੰਜਾਬ ਦਾ ਮੀਡੀਆ ਇੱਥੇ ਮੇਨਸਟ੍ਰੀਮ ਬੋੜਿਆ ਨਹੀਂ ਪੱਥ ਦੇ ਮੇੜੇ ਸਲੀਆਂ ਗੁਜ਼ਰ ਜਾਂਦੀਆਂ ਸੜੀਆਂ ਗੁਜ਼ਰ ਜਾਂਦੀਆਂ ਨਸਲਾਂ ਗੁਜ਼ਰ ਜਾਂਦੀਆਂ ਪੰਥ ਦਾ ਮਹਿਣਾ ਨਹੀਂ ਲੈਂਦਾ ਇਹਨਾਂ ਨੂੰ ਕਹਿ ਦਿਓ ਪੰਥ ਵਿਰੋਧੀ ਤੁਹਾਨੂੰ ਇਲਾਣ ਕੱਲਾਣੇ ਜਾਊਗਾ ਜੇ ਤੁਸੀਂ ਸਰਦਾਰ ਮਾਨ ਦੀ ਚੋਣ ਪ੍ਰਚਾਰ ਦੇ ਵਿੱਚ ਆ ਕੇ ਉਹਨਾਂ ਦੀਆਂ ਇੰਟਰਵਿਊ ਨਹੀਂ ਕਰੋਗੇ ਜਾਂ ਉਹਨਾਂ ਨੂੰ ਸਪੇਸ ਨਹੀਂ ਦਿਓਗੇ ਸਾਰੀ ਗੱਲ ਹੀ गल ਹੁਣ ਸਾਡੇ ਵਕਾਰ ਧਿਆਗੀ ਆ। ਵਾਕੀ ਲੜਾਈ ਹੋਂਦ ਦੀ ਆ ਕਿਸਾਨੀ ਸੰਘਰਸ਼ ਤੇ ਖਤਮ ਨਹੀਂ ਹੋਈ ਆ ਕਿ ਉਹ ਤਾਂ ਪਹਿਲੀ ਇੱਕ ਪਲਾਹ ਪੱਟੀ ਸੀ ਆਪਾਂ। ਲੜਾਈ ਹੋਂਦ ਦੀ ਆ ਲੜਨੀ ਆ ਕਿ ਨਹੀਂ ਲੜਨੀ। ਬਾਬੇ ਦੀਪ ਸਿੰਘ ਅੰਗੂ ਲਕੀਰ ਖਿੱਚ ਕੇ ਲੜਨੀ ਪੈਣੀ ਆ ਤੇ ਜੇ ਨਾ ਲੜ ਸਕੇ ਕਬੂਤਰ ਅੰਗੂ ਅੱਖਾਂ ਵਿੱਚ ਹੀ ਕਈ ਸਮੇਂ ਕੌਮਾਂ ਤੇ ਇਹੋ ਜਿਹਾ ਆਉਂਦੇ ਆ ਜਦੋਂ ਯਹੂਦੀਆਂ ਤੇ ਇਹ ਸਮਾਂ ਆਇਆ ਨੇ ਆਪਦੇ ਲੀਡਰ ਵੀ ਪਛਾਣ ਲਏ ਸੀ ਨੇ ਆਪ ਦੇ ਆਪ ਨੂੰ ਬੰਦ ਕਰ ਲਿਆ ਸੀ ਵੀ ਹੁਣ ਕੋਈ ਵੱਟ ਸਕੇ ਹੁਣ ਅਸੀਂ ਮੰਥਣ ਕਰਨਾ ਬ੍ਰੇਨਸਟਾਰਮ ਕਰਨਾ ਅੰਦਰ ਆਪ ਦੇ ਕੌਮ ਨੂੰ ਸਿਹਤ ਦੇਣੀ ਆ ਆਪਦੇ ਆਗੂ ਰਚਨੇ ਆ ਸਾਡੇ ਬੁੱਧੀਜੀਵੀ ਸਾਨੂੰ ਹੁਣ ਕੋਈ ਸੇਧ ਦੇਣ ਪਰ 40 ਸਾਲਾਂ ਤੋਂ ਸਾਡਾ ਆਗੂ ਸਾਡੇ ਕੋਲੇ ਆਉਂਦਾ ਅਸੀਂ ਨਿਰਾਸ਼ ਕਰਕੇ ਤੋੜ ਦਿੰਨੇ ਆ ਗਲਤੀ ਉਹਨਾਂ ਦੀ ਥੋੜੀ ਆ ਹਾਰ ਉਹਨਾਂ ਦੀ ਕਦੇ ਹੋਈ ਨਹੀਂ ਹਰ ਸਾਡੀ ਹੋਈ ਹੈ ਸੋ ਇਸ ਕਰਕੇ ਬੇਨਤੀ ਮੇਰੀ ਇਹੀ ਆ ਸਾਰੀ ਕੌਮ ਨੂੰ ਸਾਰੇ ਮਸਲਾਈ ਭਾਈਚਾਰੇ ਨੂੰ इवन ਪੰਜਾਬ ਤੇ ਰਹਿੰਦੇ ਹਿੰਦੂਆਂ ਨੂੰ ਜਦੋਂ ਪੰਜਾਬ ਤੇ ਜਦੋਂ ਹੋਇਆ ਬਖਸ਼ ਹਿੰਦੂ ਵੀ ਨਹੀਂ ਉਹਨਾਂ ਨੇ ਸੋ ਕੌਮੀਅਤ ਨੂੰ ਪਛਾਣੋ ਬੰਦਰ ਰੰਗ ਉੱਠਾਣਾ ਲਿਆ ਕੇ ਰੋ ਜਿਹੜਾ ਬੰਦਾ ਕੌਮियत ਦੀ ਗੱਲ ਕਰਦਾ ਸਾਡਾ ਫਰਜ਼ ਆ ਕੌਮियत ਦੀ ਗੱਲ ਕਰਨੀ ਕੇਲੇਵਾਲ ਨੂੰ ਜਾਵਾਂਗੇ ਜਾਵਾਂਗੇ ਜੇ ਤੁਸੀਂ ਆਪ ਹੀ ਢਾਉਣ ਲੱਗ ਗਏ ਫਿਰ ਦੁਸ਼ਮਣ ਤੇ ਤੁਹਾਡੇ ਚ ਕੋਈ ਫਰਕ ਨਹੀਂ ਗੱਲਾਂ ਆਪਾਂ ਕਰਨੀਆਂ ਸੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਜਿਉਂਦੇ ਵਾਸਤੇ ਰਹੋ ਜੀ ਆਪਦੀ ਗੈਰਤ ਨੂੰ ਤੇ ਆਪਦੇ ਵਕਾਰ ਨੂੰ ਅਸੀਂ ਜਿਉਂਦਾ ਰੱਖੀਏ ਇਹ ਸਾਡਾ ਹੁਣ ਫਰਜ਼ ਇਹ ਆ ਵੀ ਮਾਨ ਸਾਹਿਬ ਨੂੰ ਜਿਤਾ ਕੇ ਆਪਾਂ ਇੱਥੋਂ ਭੇਜੀਏ ਤੁਸੀਂ ਇਸ इस ਦੇ ਇੱਥੇ ਰਹਿੰਦੇ ਹੋ ਇਸ ਇਲਾਕੇ ਨਾਲ ਬਿਲੋਂਗ ਕਰਦੇ ਹੋ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਤੁਹਾਡੀ ਬਣ ਜਾਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਦੀਪ ਸਿੱਧੂ ਦਾ ਸਤਿਕਾਰ ਕਰੈਗੀ ਇੱਥੋਂ ਦੀ ਜਿਹੜੀ ਸਾਡੀ ਨੌਜਵਾਨ